ਤੇ ਬਾਈ ਗਰੂ ਸੋਖ ਰੱਖੇ 2022 ਚ ਸਿੱਧੂ ਮੂਸੇ ਵਾਲਾ ਖੜਾ ਹੋਊਗਾ ਤੇ ਐ ਇਦਾਂ ਹੀ ਧੱਕਾ ਚੱਲਦਾ ਰਿਹਾ ਮਰ ਜਿੱਥੇ ਸਾਡੀ ਰੋਟੀ ਕੋਈ ਜਾਊ ਅਸੀਂ ਮੱਖਲ ਪਾੜ ਦਿਆਂਗੇ ਠੀਕ ਹੈ ਨਾ ਜੀ ਕਹਿੰਦਾ ਗਾਈਆਂ ਦਾ ਡਰ ਜਾਂਦੀਆਂ ਡਰਦੇ ਨਾਲ ਸ਼ੇਰ ਡਰਦੇ ਅਸੀਂ ਖੇਤੀ ਧੰਦੇ ਨੂੰ ਇੰਨਾ ਕਿ ਪਿਆਰ ਕਰਦੇ ਆਂ ਅਸੀਂ ਤਾਂ ਆਪਣੇ ਨਾਮ ਵੀ ਟਰੈਕਟਰ ਆਲੇ ਨਾਮ ਤੋਂ ਰੱਖੇ ਹੋਏ ਆਂ ਸਿੱਧੂ 911 ਇਹ ਅਸਲ ਵਿੱਚ ਮੁੱਦਾ ਹੈ ਕੀ ਹੈ ਆਪਣੇ ਜੋ ਬਹੁਤਿਆਂ ਨੂੰ ਇਹ ਚੀਜ਼ ਨਹੀਂ ਪਤਾ ਹੋਣੀ ਵੀ ਇਹ ਐ ਐਮਐਸਪੀ ਹੈ ਕੀ ਹੈ ਕੀ ਕਰਨ ਜਾ ਰਹੇ ਨੇ ਕਿਹੜਾ ਇਹ ਬਿੱਲ ਹੈ ਅੱਜ ਤੋਂ ਤਕਰੀਬਨ 60 ਸਾਲ ਪਹਿਲਾਂ ਜਦੋਂ ਆਪਣਾ ਦੇਸ਼ ਆਜ਼ਾਦ ਵੀ ਨਹੀਂ ਹੋਇਆ ਸੀ ਉਦੋਂ ਆਪਣਾ ਖੇਤੀ ਸਿਸਟਮ ਕੁਛ ਐ ਹੋ ਜਾ ਹੁੰਦਾ ਸੀ ਵੀ ਜੇ ਮੈਂ ਆੜਤੀਆ ਜਾਂ ਸ਼ਾਹੂਕਰਾਂ ਮੈਂ ਕਿਸੇ ਤੋਂ ਪੈਸੇ ਲੈਣੇ ਨੇ ਜਦੋਂ ਅਗਲੇ ਦੀ ਹੜੀ ਸੋਣੀ ਆ पर ਉਹ ਤੋਂ ਬਾਅਦ ਸਰਕਾਰ ਜਦੋਂ ਆਜ਼ਾਦ ਹੋਇਆ ਦੇਸ਼ ਆਪਣਾ ਸਰਕਾਰ ਨੇ ਇੱਕ ਖਰੜਾ ਤਿਆਰ की ਉਹਦਾ ਨਾਮ ਕੀ ਰੱਖਿਆ ਏਪੀਐਮਸੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਵੀਰੇ ਇੱਕ ਮਿੰਟ ਗੱਲ ਸੁਣੋ ਯਾਰ ਉਹਦੇ ਚ ਉਹਨਾਂ ਨੇ ਕੀਤਾ ਵੀ ਸਾਰੇ ਬੰਨਿਓ ਸਰਕਾਰ ਬੰਨਿਓ ਲਾਇਸੈਂਸਡ ਬੰਦੇ ਹੀ ਫਸਲ ਖਰੀਦ ਸਕਣਗੇ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਆਰਥੀਆਂ ਨਾਲ ਆਪਣਾ ਹੁਣ ਤੱਕ 9 ਮਾਸ ਦਾ ਰਿਸ਼ਤਾ ਚੜਿਆ ਆ 40 ਸਾਲ ਮੈਨੂੰ ਲੱਗਦਾ ਹੁਣ 60 ਸਾਲਾਂ ਦੇ ਤਕਰੀਬਨ ਹੋ ਗਿਆ 1947 ਤੋਂ ਬਾਅਦ ਆ ਐਪੀਐਮਸੀ ਚੱਲਣ ਲੱਗ ਗਿਆ ਉਹਦੇ ਚ ਕੀ ਕੀਤਾ ਗਿਆ ਐਮਐਸਪੀ ਦਿੱਤੀ ਗਈ ਐਮਐਸਪੀ ਦਾ ਕੀ ਮੀਨਿੰਗ ਆ ਮਿਨੀਮਮ ਸਪੋਰਟਿੰਗ ਪ੍ਰਾਈਸ ਵਿਕਟੋ ਘਟ ਭਈ ਐਨੀ ਐਨੇ ਰੇਟ ਤੇ ਸਾਡੀ ਫਸਲ ਕੀ ਕਰੂਗੀ ਵਿਕੂਗੀ ਵਿਕੂਗੀ ਐ ਤੂੰ ਘਟ ਕੋਈ ਰੇਟ ਦੇ ਹੀ ਨਹੀਂ ਸਕਦਾ ਹੋ ਗਿਆ ਵੀ ਇੱਕ ਸਰਕਾਰ ਬਣੀਓ ਇੱਕ ਆਪਾਂ ਨੂੰ ਤੈਤ ਰੇਟ ਮਿਲ ਗਿਆ ਜਿਹਦੇ ਚ ਆਪਾਂ ਉਹਨੇ ਰੇਟ ਤੋਂ ਜਿਆਦਾ ਜਿਆਦਾ ਫਸਲ ਖਰੀਦ ਸਕਦੇ ਨੇ ਜਿਹੜੇ ਆੜਤੀ ਹੋਣਗੇ ਉਹਦੋਂ ਘਟ ਨਹੀਂ ਖਰੀਦਣਗੇ ਪਰ ਟਾਈਮ ਵਕਤ ਕਿਹੋ ਜਿਹਾ ਆ भी ਐਮ ਐਸ ਪੀ ਵੀ ਇਹਨਾਂ ਨੇ ਫੇਲ ਵਾਂਗੂ सारे ਸਾਰੇ ਦੇਸ਼ ਦੇ ਵਿੱਚ ਐਮ ਐਸ ਪੀ ਵੀ ਕੀ ਕੀਤਾ ਇਹਨਾਂ ਨੇ ਭੰਗ ਕਰਨ ਵਾਲੀ ਹੋਈ ਕਰਤੀ ਕਿਉਂਕਿ ਸਿਰਫ 6% ਕਿਸਾਨ ਆ ਸਾਰੇ ਦੇਸ਼ ਦਾ ਜਿਹਨੂੰ ਐਮ ਐਸ ਪੀ ਮਿਲ ਰਹੀ ਹੈ ਯਾਨੀ ਕਿ ਜਿਹੜੀ ਮਿਨੀਮਮ ਸਪੋਰਟਿੰਗ ਪ੍ਰਾਈਸ ਮਿਲ ਰਹੀ ਹੈ ਪੂਰੇ 6% ਵਿਰੋਧੀ ਬਿੱਲ ਉਹ ਮਿਲ ਦੇ ਵਿੱਚ ਕੀ ਹੈ ਕੀ ਹੋ ਗਿਆ ਲੰਘ ਜਾ ਲੰਘ ਜਾ ਘਬਰਾਟ ਹੁੰਦੀ ਨਾ ਆ ਜਾ ਨੰਘਾ ਦੇ ਵੀਰ ਵਰਤੇ ਬਾਈ ਕੋਕਾ ਨਾ ਮਾਰ ਮੇਰੀ ਗੱਲ ਸੁਣ ਟੀਕਾ ਗੜੀ ਖੁਸ਼ੀ ਚ ਮਾਰਦੇ ਹੋ ਬਾਈ ਖੜਾ ਲੱਗਿਆ ਕਿਉਂ ਮੇਰਾ ਨਾ ਕਰੋ ਮੇਰਾ ਵੀਰ ਮੇਰੀ ਮਾਂ ਵੀ ਬੈਠੀ ਹੈ ਇੱਥੇ ਥੋਡੀਆਂ ਮਾਵਾ ਵੀ ਹੋਣਗੀਆਂ ਕੋਕਾ ਨਾ ਮਾਰੋ ਮੇਰਾ ਠੀਕ ਹੈ ਨਾ ਬਿੱਲ ਤੇ ਅਕੋਰਡਿੰਗ ਕੀ ਕਹਿੰਦੇ ਨੇ ਕਹਿੰਦੇ ਸਰਕਾਰ ਨਹੀਂ ਖਰੀਦੂਗੀ ਕੁਝ ਵੀ ਖਰੀਦਣਗੇ ਅਦਾਨੀ ਕੀ ਦਿੱਤਾ ਕਹਿੰਦੇ ਕੋਈ ਟੈਕਸ ਨਹੀਂ ਦੇਣ ਦੇ ਅਸੀਂ ਕਦੋਂ ਕਿਹਾ ਵੀ ਅਸੀਂ ਟੈਕਸ ਨਹੀਂ ਦੇਣਾ ਟੈਕਸ ਦੇਵਾਂਗੇ ਅਸੀਂ ਸਾਨੂੰ ਮੰਨਦੇ ਹੋ ਫਸਾਉਂਦੇ ਇਹ ਕੀ ਕਰਨਾ ਚਾਹੁੰਦੇ ਆ ਵੀ ਆਪਾਂ ਟੈਕਸ ਬੰਦ ਕਰ ਦਿੰਨੇ ਆ ਇਹ ਕਿਸਾਨਾਂ ਨੂੰ ਆਪਾਂ ਉਧਰ ਚੋੱਕ ਕੇ ਤੇ भी ਦੇਣਾ ਉਸ ਦਿਵਾਰ तुरे ਵੀ ਧੂਹੇ ਚਲੰਤ ਮਾਰਾਂਗੇ ਤੁਰੇ ਫਿਰਨਗੇ ਗੱਲ ਇਹ ਹੈ ਕਿ ਨਹੀਂ ਹੈ ਸਾਡਾ ਕਿਸੇ ਸਰਕਾਰ ਨਾਲ ਕਿਸੇ ਫਿਰਕੇ ਨਾਲ ਵਿਰੋਧ ਨਹੀਂ ਪਰ ਜਿੱਥੇ ਸਾਡੀ ਰੋਟੀ ਕੋਹੀ ਜਾਊ ਅਸੀਂ ਬਖੜ ਪਾੜ ਦੇਾਂਗੇ ਜਿਹੜੀਆਂ ਮਿੱਠੀਆਂ ਗੋਲੀਆਂ ਵੋਟਾਂ ਵੇਲੇ ਲੀਡਰ ਬਣਦੇ ਹੁੰਦੇ ਨੇ ਜਿਹੜੀਆਂ ਚੂਸਦੇ ਹੋ 20 ਦਿਨਾਂ ਬਾਅਦ ਮੁੱਕ ਜਾਂਦੀਆਂ ਇਹ ਸਾਲ ਵਾਲੀ ਦੇਣ ਨੂੰ ਫਿਰਦੇ ਆ ਵੀ ਇੱਕ ਸਾਲ ਦੇਵਾਂਗੇ ਰੇਟ ਉਸ ਤੋਂ ਬਾਅਦ ਮਾਰਾਂਗੇ ਟੂਹੇ 'ਚ ਕਰਛੇ ਵੀ ਚੱਲ ਵੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨਾ ਤੋਂ ਤੁਸੀਂ ਕਿੱਲੇ ਏਕੜ ਛਡਾਉਣ ਨੂੰ ਫਿਰਦੇ ਆ ਇਹ ਬਤੰਦਰ ਹੋੜਾ ਵੀ ਨਹੀਂ ਛੱਡਦੇ ਅੱਜ ਸਾਨੂੰ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੀਮਤ ਕਰਦੇ ਮਾਨਸਾਲੇ ਨੂੰ ਮਾਨਸਾਲੇ 'ਚ ਬਿਠਾ ਦਿਓ ਬਰਨਾਲੇ ਵਾਲੇ ਨੂੰ ਬਰਨਾਲੇ 'ਚ ਬਿਠਾ ਦਿਓ ਤਲਵੰਡੀ ਵਾਲੇ ਨੂੰ ਤਲਵੰਡੀ 'ਚ ਬਿਠਾ ਦਿਓ ਪੰਜਾਬ ਵਾਲੇ ਨੂੰ ਪੰਜਾਬ ਚਾਰਿਆਂ ਨੇ ਵਾਲੇ ਨੂੰ ਹਰਿਆਣੇ 'ਚ ਤੁਸੀਂ ਇਹ ਤੱਕਾ ਯੂਪੀ 'ਚ ਕਰ ਸਕਦੇ ਹੋ ਪੰਜਾਬ 'ਚ ਕਰੋਗੇ ਤੁਹਾਡਾ ਭਲੇਖਾ ਕਿਉਂਕਿ ਸਾਡੀਆਂ ਜ਼ਿੰਦਗੀਆਂ ਹਲਾ ਨਾਲ ਟਰੈਕਟਰਾਂ ਨਾਲ ਸੁਹਾਗਿਆਂ ਨਾਲ ਜੁੜੀਆਂ ਹੋਈਆਂ ਨੇ ਤੇ ਜੇ ਸਾਡੇ ਤੋਂ ਕੋਈ ਇਹ ਖੋਊਗਾ ਅਸੀਂ ਕਦੇ ਵੀ ਪ੍ਰੋਟੈਸਟ ਨਹੀਂ ਕਰਾਂਗੇ ਤੇ ਬਾਈਗਰੂ ਸੋਖ ਰੱਖੇ 2022 ਚ ਸਿੰਧੂ ਮੂਸੇ ਵਾਲਾ ਖੜਾ ਜੇ ਇੰдый ਧੱਕਾ ਚੱਲਦਾ ਰਿਹਾ ਮਾਂ ਜਿੱਥੇ ਸਾਡੀ ਰੋਟੀ ਕੋਹੀ ਜਾਊ ਅਸੀਂ ਮੱਖਲ ਪਾੜ ਦਿਆਂਗੇ ਠੀਕ ਹੈ ਨਾ ਜੀ ਕਹਿੰਦਾ ਗਾਈਆਂ ਦਾ ਡਰ ਜਾਂਦੀਆਂ ਡਰਦੇ ਨਾਲ ਸ਼ੇਰ ਵੀ ਡਰਦੇ ਅਸੀਂ ਖੇਤੀ ਦੇੰਦੇ ਨੂੰ ਇੰਨਾ ਕਿ ਪਿਆਰ ਕਰਦੇ ਆਂ ਕਿ ਅਸੀਂ ਤਾਂ ਆਪਣੇ ਨਾਮ ਨਹੀਂ ਟਰੈਕਟਰ ਆਲੇ ਨਾਮ ਤੋਂ ਰੱਖੇ ਹੋਏ ਆ ਸਿੱਧੂ 911